ਹਜਾਰ ਤੇ ਹਰਾਇਆ ਅੱਜ ਅਸੀਂ ਤੇ ਦਰਬਾਰ ਸਾਹਿਬ ਮੱਥਾ ਟੇਕਿਆ ਆਸ਼ੀਰਵਾਦ ਲਿਆ ਗੁਰੂ ਤੋਂ ਕਿ ਸਮਤ ਬਖਸ਼ੇ ਸਾਨੂੰ ਬਲ ਬਖਸ਼ੇ ਜਿਸ ਮਕਸਦ ਲਈ ਅਸੀਂ ਨਿਕਲੇ ਹੋਏ ਆ ਫਿਰ ਜੱਲਿਆ ਬਾਗ ਦੇ ਵਿੱਚ ਸ਼ਹੀਦਾਂ ਨੂੰ ਨਤਮਸਤਕ ਹੋਏ ਜਿਹੜੇ ਜ਼ੁਲਮ ਦੇ ਖਿਲਾਫ ਲੜਾਈ ਲੜਨ ਲਈ ਉੱਥੇ ਇਕੱਠੇ ਹੋਏ ਸੀ ਉਸ ਤੋਂ ਬਾਅਦ ਗੁਰਗਿਆਣਾ ਮੰਦਰ ਗਏ ਅਸ਼ੀਰਵਾਦ ਲਿਆ RAM गए, ਗਏ ਅਸ਼ੀਰਵਾਦ ਲਿਆ ਹੁਣ ਤੁਹਾਡੇ ਕੋਲੇ ਆ ਵੀਰੋ ਜਿਸ ਕਿਸਮ ਦਾ ਰਿਕਾਰਡ ਤੁਸੀਂ ਬਣਾਇਆ ਹੈ 92 ਸੀਟਾਂ ਦਾ ਇਹ ਪਹਿਲਾ ਹਿਸਟਰੀ ਚ ਪੰਜਾਬ ਚ ਕਦੇ ਨਹੀਂ ਹੋਇਆ ਸੀ ਇਹ 8-10 ਦਿਨ 20 ਤਰੀਕ ਤੋਂ 20 ਫਰਵਰੀ ਇਹ ਆਪਣਾ ਦਿਲ ਬਹਿਲਾਉਂਦੇ ਰਹੇ ਕਿਸੇ ਵੀ ਸਰਕਾਰ ਨਹੀਂ ਆਉਣੀ ਇਹਦੇ मिल ਮਿਲ ਜਾਗੇ ਉਹਦੇ ਨਾਲ ਕਰ ਲਾਂਗੇ ਗੱਠਜੋੜ ਸਾਨੂੰ ਪਤਾ ਸੀ ਕਿ ਇਹ ਪਾਰਟੀਆਂ ਆਪਸ ਵਿੱਚ ਮਿਲ ਗਈਆਂ ਮਿਲਦੀਆਂ ਰਹਿਣ ਲੋਕ ਆਪਸ ਵਿੱਚ ਇਕੱਠੇ ਹੋ ਗਏ ਸਾਡੇ ਨੈਸ਼ਨਲ ਕਨਵੀਨਰ ਦਿੱਲੀ ਦੇ ਮੁੱਖ ਪੰਜਾਬ ਨੂੰ टाइम दिता रोड ਦਿੱਤਾ ਰੋਡ ਸ਼ੋਅ ਕੀਤੇ ਜਿੱਥੇ-ਜਿੱਥੇ ਮੌਕਾ ਮਿਲਿਆ ਵੀਰੋ ਇਹ ਉਹ ਪਾਰਟੀ ਹੈ ਜਿਹੜੀ चो ਗਰਾਊਂਡ ਚੋਂ ਅੰਦੋਲਨ ਚੋਂ है ਹੋਈ ਹੈ ਇਹ ਉਹ ਪਾਰਟੀ ਹੈ ਜਿਹੜੀ ਅਰਵਿੰਦ ਕੇਜਰੀਵਾਲ ਜੀ ਨੇ 22 ਦਿਨ ਭੁਖ ਹੜਤਾਲ ਕਰਕੇ ਬਣਾਈ ਹੈ ਇਹ ਉਹ ਪਾਰਟੀ ਹੈ ਜਿਹੜੀ 빌나 ਭਰਨ ਕਰਕੇ जोड़ ਜੋੜ ਜੋੜ ਕੇ ਪਾਰਟੀ ਬਣੀ ਐ ਸੋ ਵੀਰੋ ਇਕਾ काम शुरू ਸ਼ੁਰੂ ਹੋਣਗੇ ਪਹਿਲੇ ਦਿਨ ਤੋਂ ਹੀ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਲੋਕਾਂ ਦੀ ਕਿੰਨੀ है ਫਿਕਰ ਹੈ 122 ਬੰਦੇ ਉਹਨਾਂ ਦੀ ਸਿਕਿਉਰਿਟੀ ਘਟਾਈ ਹੈ 403 ਪੁਲਿਸ ਵਾਲੇ ਵਾਪਸ ਥਾਣੇ ਚ ਚਲੇ ਗਏ 27 27 ਪੁਲਿਸ ਦੀਆਂ ਗੱਡੀਆਂ ਖਾਣੇ ਚ ਆ ਗਈਆਂ ਲੋਕਾਂ ਨੂੰ ਲਾਬਰ ਛੱਡਿਆ ਹੋਇਆ ਹੈ ਲੋਕਾਂ ਨੂੰ ਕਹਿੰਦੇ ਠਿਕਰੀ ਪੈਰੇ ਲਾ ਲਓ ਪਰ ਲੀਡਰਾਂ ਦੇ ਘਰਾਂ ਸਾਹਮਣੇ ਟੰਬੂ ਲਾ ਕੇ ਬੈਠੇ ਆ ਪੁਲਿਸ ਉਹ ਰਾਖੀ ਕਰਦੀ ਆ ਫੈਸਲਾ ਹੋਇਆ ਪਹਿਲੇ ਦਿਨ ਹੀ ਫੈਸਲਾ ਹੋ ਜੂਗਾ ਕਿਸੇ ਵੀ ਸਰਕਾਰੀ ਦਫਤਰ ਚ ਪੰਜਾਬ ਦੇ ਕਿਸੇ ਵੀ ਸਰਕਾਰੀ ਦਫਤਰ ਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀ ਹੋਣੀ ਲੱਗੀ ਇਹ ਆਪਣੀਆਂ ਫੋਟੋਆਂ ਲਾ ਲਈ ਚਾਪੂਰੇ ਕਰੀ ਜਾਂਦੇ ਆ ਜਿੰਦਾਬਾਦ ਦਿਲ ਚੋਣੀ ਚਾਹੀਦੀ ਹੈ ਫੋਟੋ ਦਿਲ ਚ ਹਕੂਮਤ दिलो पर राज होता है यूं कहने को तो मुर्गे के सर पे भी ताज होता है एक लाइव प्रोग्राम दे विच के देता सी कि चरणजीत सिंह चन्नी संतोश सर दे भदौर दोनों तो हारूंगा मैं कहता सी मैं कहता पंचे बादल हारेंगे ਦੇਵਾਲ ਸਾਹ ਹਾਰੇ ਸੁਖਬੀਰ हारे ਆ ਰਹੇ ਆ ਅਵੇਸ਼ ਪ੍ਰਤਾਪ ਕੈਰੋਂ ਹਾਰੇ ਮਜੀਠੀਆ ਹਾਰੇ ਜਿਹੜੀ ਮਜੀਠੀਆ ਲਈ ਘਟ ਰਹੀ ਉਹ ਮੰਨਪੀਲ ਬਾਦਲ ਨੇ ਪੂਣੀ ਕਰਦੀ ਤਾਂ ਜੋ ਵੀਰੋ ਹੁਣ ਆਪਾਂ 16 ਤਰੀਕ ਨੂੰ ਜਿੰਦੂ ਵੀ ਹਾਰ ਗਿਆ ਇਹ ਤਾਂ ਉਹ ਕੰਮ ਹੈ ਹੁਣ क्रिकेट ਦਾ ਵਰਲਡ ਕੱਪ ਹੋਵੇ ਪਾਕਿਸਤਾਨ ਦੀ ਪਰਿਕਲਪਾ ਤੁੰਗ ਪਾਕਿਸਤਾਨ ਦੀ ਟੀਮ ਜੇ ਹਾਰ ਜੇ ਆ ਉਥੋਂ ਦੇ ਲੋਕਾਂ ਨੂੰ ਕਹਿੰਦੇ ਤੁਸੀਂ ਹਾਰ ਗਏ ਉਹ ਕਹਿੰਦੇ ਇੰਡੀਆ ਕਿਹੜਾ ਜਿੱਤ ਗੋਲਾ तरीक ਨੂੰ ਹੌਜੁਕ ਸਮਾਗਮ ਹੈ ਜਿਹੜੇ ਸਮਾਗਮ ਪਹਿਲਾਂ ਰਾਜ ਭਵਨ ਚ ਮਹਿਲਾ ਚ ਹੁੰਦੇ ਸੀ ਉਹ ਸ਼ਹੀਦਾਂ ਦੇ ਪਿੰਡਾਂ ਚ ਆਉਣਗੇ ਖੜਕੜ ਕਲਾ ਪਹੁੰਚ ਚੁੱਕਾਂਗੇ ਗੋਲਾ ਤਰੀਕ ਨੂੰ ਤੁਹਾਨੂੰ ਖੁੱਲਾ ਸੱਦਾ মিডিਆ মিডি ਦੇ ਜਿਹੜੇ ਜਿਹੜੇ ਦੇਖਦੇ ਨੇ ਟੀਵੀ ਐਸਪਕ ਸਾਰੇ ਪੰਜਾਬੀਆਂ ਨੂੰ सलाम करना ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਘਰ ਘਰ ਪਹੁੰਚਾਉਣ ਦੀ ਸੌ ਚੁੱਕਣੀ ਹੈ ਸੌ ਕੱਲੀ ਮੈਂ ਨਹੀਂ ਚੁੱਕਣੀ ਸੌ ਤੁਸੀਂ ਵੀ ਨਾਲ ਹੀ ਚੁੱਕੋ ਕਿ ਸਾਰੀ ਮੁਕਮਤਰੀ ਬਣਾਉਣੀ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹੀਆ ਜੈ ਹਿੰਦ ਹਰਦੀਪ ਕੈਦਰੀਵਾਲ ਦੀ ਪੜਨਾ पंजाब ਕੇ 3 करोड़ लोगों को 3 करोड़ पंजाबियों को मेरा नमस्कार मेरा सत श्री अकाल आज सुबह हम गुरु साहब जी के सामने नतमस्तक हुए फिर दरजियाना मंदिर में नतमस्तक हुए राम तीर्थ मंदिर में मन नतमस्तक हुए जलियावाला बाग शहीदों के सामने नतमस्तक हुए अब हम पंजाब के 3 करोड़ लोगों के सामने नतमस्तक हो रहे हैं तो उसी कमाल कर देता उसी कमाल कर देता आई लव यू पंजाब पूरी दुनिया को पूरी दुनिया में चर्चे हो रहे हैं आप लोगों के पूरी दुनिया को यकीन नहीं हो रहा कितना बड़ा انقلاب आ गया पंजाब के अंदर दुनिया वाले ये तो जानते थे कि पंजाबी इंक्लाब करते हैं लेकिन इतना बड़ा इंक्लाब सारे हार गए सारे हार गए सुखबीर बादल जी आ गए प्रकाश सिंह बादल जी आ गए नवजोत सिंह सिद्धू जी आ गए अजीतिया हार गए चरण सिंह चन्नी दोनों सीटों से हार गए आदेश प्रताप कहरो आ गए मनप्रीत बादल आ गए भक्कल जी आ गई आपने किसी को नहीं छोड़ा दोस्तों यह बहुत बड़ा इंक्लाब है बहुत बड़ा इंक्लाब और यह पंजाबी कर सकते थे पूरी दुनिया में और किसी की ताकत नहीं है पंजाब के लोग ही कर आप लोगों ने झाड़ू चला दी मेरे को बहुत खुशी है कई सालों के बाद कई सालों के बाद आज पंजाब को पहली बार एक ईमानदार मुख्यमंत्री मिलाया मेरा छोटा भाई मेरा छोटा भाई भगवान कटतरी ईमानदार है ईमानदार सीएम मिला है ईमानदार सरकार बनेगी अगर कोई हमारा अपना मंत्री भी अगर हमारा कोई एमएलए भी अगर इधर-उधर करेगा उसको बख्शेंगे नहीं सीधा जेल भेज देंगे कटतरी ईमानदार सरकार होगी पंजाब को लूट रहे थे जो ये लोग ये लूट बंद होगी अब सरकारी एक-एक पैसा आप लोगों के ऊपर खर्च होगा गरीबों के ऊपर खर्च होगा पंजाब के ऊपर खर्च होगा जितनी गारंटियां दी हैं सारी गारंटियां पूरी करेंगे एक-एक गारंटी पूरी करेंगे कुछ में समय लग सकता है कुछ में तुरंत हो सकती हैं लेकिन सारी गारंटियां पूरी करेंगे और 16 तारीख को ये शपथ लेंगे खड़खड़ कला में उस दिन भगवंत मान मुख्यमंत्री नहीं बनेंगे पंजाब का एक-एक बच्चा मुख्यमंत्री बनेगा एक-एक आदमी मुख्यमंत्री बनेगा जितने लोग ये प्रोग्राम देख रहे हैं टीवी में भी चारों तरफ सब लोग एक-एक आदमी को एक-एक पंजाबी को उस दिन खड़खड़ कलाना है सबको सोच उठने के लिए भगवंत मान के साथ सब लोग सो चुकेगे ਸਭ ਲੋਕ ਮੁੱਖ ਮੰਤਰੀ ਬਣेंगे और इस انقلاب को आगे लेके जाना है अब पंजाब का विकास ही विकास होगा दोस्तों हम रंगला पंजाब बनाएंगे हस तक खुशहाली हस तक खुशी भारत